ਸਤਿ ਸ਼੍ਰੀ ਅਕਾਲ ਜੀ मैं ਨੂੰ ਮੈਂ ਪ੍ਰੀਤੀ ਮਾ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਪਟਿਆਲਾ ਜੋਬ ਕਰਦੀ ਆ ਮੈਂ ਰਾਜਪੁਰਾ ਦੀ ਰਹਿਣ ਵਾਲੀ ਆ ਰੋਜ਼ ਮੈਂ ਪਟਿਆਲਾ ਤੋਂ ਰਾਜਪੁਰਾ ਰਾਜਪੁਰਾ ਤੋਂ ਪਟਿਆਲਾ ਆਪ ਡਾਊਨ ਕਰਦੀ ਆ ਮੈਂ ਰੋਜ਼ ਪੀਆਰਟੀਸੀ ਤੇ ਟਰੈਵਲ ਕਰਦੀ ਆ ਔਰ ਜਦੋਂ ਦੀ ਮੈਂ ਇੱਥੇ ਜੋਬ ਕਰਨ ਲੱਗੀ ਆ ਸਾਲ ਤੋਂ ਉੱਪਰ ਹੋ ਗਿਆ ਰੋਜ਼ ਹੀ ਮੈਨੂੰ ਇਹ ਦਿੱਕਤ ਆਂਦੀ ਆ ਕਿ ਜਦੋਂ ਵੀ ਮੈਨੂੰ ਟਾਊਨ ਦੀ ਬੱਸ ਮਿਲ ਜੇ ਤਾਂ ਬਹੁਤ ਵਧੀਆ ਹੁੰਦਾ ਔਰ ਜਦੋਂ ਵੀ ਮੈਨੂੰ ਕੋਈ ਮੋਹਾਲੀ ਜਾਂ ਫਿਰ ਮੈਨੂੰ ਚੰਡੀਗੜ੍ਹ ਦੀ ਬੱਸ ਮਿਲ ਜੇ ਜਾਂ ਲਾਂਡਰਾ ਦੀ ਮਿਲ और ਬਿਠਾਉਂਦੇ ਹੀ ਨਹੀਂ ਔਰ ਉਹਨੂੰ ਜਦੋਂ ਪੁੱਛੋ ਕਿ ਹਾਂ ਰਾਜਪੁਰਾ ਜਾਣਾ ਤਾਂ ਸਿੱਧਾ ਹੀ ਮਨਾ ਕਰ ਦਿੰਦੇ ਨਹੀਂ ਇਹ ਬੱਸ ਤਾਂ ਰਾਜਪੁਰੇ ਜਾਣੇ ਨਹੀਂ ਪੱਲਾ ਇਹਨਾਂ ਨੂੰ ਪੁੱਛਣਾ ਲਾ ਹੋਵੇ ਕਿ ਰਾਜਪੁਰੇ ਤੋਂ ਕ੍ਰੋਸ ਕਰਕੇ ਕੋਈ ਮੋਹਾਲੀ ਚੰਡੀਗੜ੍ਹ ਨੂੰ ਹੋਰ ਕੋਈ ਰਸਤਾ ਜਾਂਦਾ ਆ ਵੀ ਤੁਹਾਨੂੰ ਦਿੱਕਤ ਕੀ ਆ ਜੇ ਕੋਈ ਯੂਨੀਵਰਸਿਟੀ मैं उस बस 'ਚ ਬੈਠ ਗਈ ਫਿਰ ਇਹਨਾਂ ਨੇ ਯੂਨੀਵਰਸਿਟੀ ਰੋਕਿਆ ਵੀ ਤੁਹਾਨੂੰ ਉਹ ਕੁੜੀਆਂ ਨਾਲ ਵੈਰ ਕੀ ਸੀਗਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬਿਠਾਇਆ ਤੁਹਾਡੇ ਬਾਪ ਦੀ ਬੱਸ ਤਾਂ ਹੈ ਨਹੀਂ ਸਰਕਾਰੀ ਬੱਸ ਆ ਤੁਸੀਂ ਕਿਉਂ ਕੁੜੀਆਂ ਨਾਲ ਵੈਰ ਕੱਢਦੇ ਹੋ ਰੋਜ਼ ਤੁਸੀਂ ਬਹਿਸ ਕਰਦੇ ਹੋ ਰੋਜ਼ ਮੈਨੂੰ ਲੜਕੇ ਆਣਾ ਪੈਂਦਾ ਇਹਨਾਂ ਨਾਲ ਜੇ ਇਹਨਾਂ ਨੂੰ ਕੋਹ ਰਾਜਪੁਰਾ ਜਾਣਾ ਤਾਂ ਬਿਠਾਣਗੇ ਨਹੀਂ ਰਾਜਪੁਰਾ ਤਾਂ ਜਾਣਾ ਹੀ ਨਹੀਂ ਜੇ ਗगन ਚੌਂਕ ਦਾ ਕਹਿ ਦੋ ਗगन ਚੌਂਕ ਨੂੰ ਤੇ ਰਾਜਪੁਰਾ ਚ ਮੰਨਦੇ ਨਹੀਂ ਭਲਾ ਇਹਨਾਂ ਇਹਨਾਂ ਨੇ ਆਪਣਾ ਕੰਮ ਕਰਨਾ ਹੋਇਆ ਇਹਨਾਂ कोई ਆਪਣਾ बैठा ਰਿਸ਼ਤੇਦਾਰ ਬੈਠਾ ਹੋਵੇ ਆਪਣਾ ਕੋਈ ਕੰਡਕਟਰ ਬੈਠਾ ਹੋਵੇ ਇਹ ਲਵਰਟੀ ਚੋਂ ਘਰੋਕ ਲੈਂਦੇ ਨੇ ਜਦੋਂ ਇਹਨਾਂ ਨੂੰ ਸਵਾਰੀ ਕੋਈ ਕਹੇ ਤੇ ਵੀ ਹਾਂ ਭਾਜੀ ਤਾਰ ਦਿਓ 2 ਮਿੰਟ ਤਾਂ ਹੀ ਤਾਰਨਗੇ ਨਹੀਂ ਔਰ ਇੰਨੀ ਲਾਪਰਵਾਹੀ ਨਾਲ ਇਹ ਬੱਸਾਂ ਚਲਾਉਂਦੇ ਆ ਕਿ ਹਾਂ ਕੋਈ ਹਾਦਸੇ ਨਹੀਂ 21 ਤਰੀਕ ਨੂੰ ਸ਼ਾਮ ਨੂੰ 6:30 ਵਜੇ ਮੈਂ ਇਹਨਾਂ ਦੀ ਬੱਸ 'ਚ ਬੈਠੀ ਇਹਨਾਂ ਨੇ ਕੀ ਕੀਤਾ ਇੰਨੀ ਅਨਬੈਲੈਂਸ ਹੋ ਰਹੀ ਸੀ ਬੱਸ ਬੈਬਲਿੰਗ ਕਰ ਰਹੀ ਸੀ ਫਿਰ ਵੀ ਕਿਸੇ ਨੇ ਧਿਆਨ ਉਹਨਾਂ ਨੇ ड्राइवर ने कुछ खा ਕੁਝ ਖਾ ਰੱਖਿਆ ਔਰ ਬੱਸ ਢਿੰਡਸਾ ਦੇ ਕੋਲ ਜਾ ਕੇ ਗੰਡਾ ਖੇੜੀ ਤੋਂ ਪਹਿਲਾਂ ਅਨਬੈਲੈਂਸ ਹੋਈ ਔਰ ਦਾ ਟਾਇਰ ਫਟ ਗਿਆ ਬੱਸ ਦਾ ਔਰ ਬੱਸ ਡਿਵਾਈਡਰ ਤੋਂ ਚੜ ਕੇ ਉਤਰੀ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਲੋਕ ਤਾਂ ਬਾਲ ਬਾਲ ਬਚੇ ਹੋ ਸ਼ੁਕਰ ਕਰ ਰਹੇ ਹੁਣ ਵੀ ਹਾਂ ਸਾਡੀ ਜਾਨ ਬਚ ਗਈ ਪਰ ਇਹ ਡਰਾਈਵਰ ਡਰਾਈਵਰ ਫਿਰ ਵੀ ਗੇਅਰ ਪਾ ਰਿਹਾ ਹੋਵੇ ਫਿਰ उस ਤੋਂ ਬਾਅਦ ਹੋਇਆ ਔਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਦੋ ਬੱਸਾਂ ਓਵਰਸਪੀਡ ਕਰਕੇ ਇੱਥੇ ਐਕਸੀਡੈਂਟ ਹੋਇਆ ਰਾਜਪੁਰੇ ਔਰ ਬਹੁਤ ਜਣਿਆਂ ਨੂੰ ਸੱਟਾਂ ਲੱਗੀਆਂ ਕਈ ਜਣਿਆਂ ਦੀ ਡੈਥ ਵੀ ਹੋਈ ਇਹਨਾਂ ਨੂੰ ਸਮਝ ਨਹੀਂ ਆਦਾ ਕਾਲੀ नहीं ਤੁਸੀਂ ਆਪਣੀ ਮਰਜ਼ੀ ਹੋਈ ਜੀ ਤਾਂ ਤੁਸੀਂ ਰੋਕੋਗੇ ਨਹੀਂ ਹੋਏਗੀ ਤਾਂ ਨਹੀਂ ਇਹਨਾਂ ਨੇ ਕਿਤੇ ਪਾਣੀ ਦਾ ਕੈਂਪਰ ਪਰਨਾ ਇਹ ਰੋਕ ਲੈਣਗੇ ਸਵਾਰੀਆਂ ਬੈਠੀਆਂ ਭਾਵੇਂ 15 ਮਿੰਟ ਲੱਗ ਜਾਣ ਭਾਵੇਂ 20 ਮਿੰਟ ਲੱਗ ਜਾ ਫਿਰ ਇਹਨਾਂ ਦਾ ਟਾਈਮ ਨਹੀਂ ਹੈ ਜੇ ਇਹਨਾਂ ਨੇ ਕੋਈ ਸਮਾਨ ਜੇ ਕੋਈ ਸਵਾਰੀ ਕਹਦੇ ਕਿ ਭਾਜੀ ਰੋਕ ਦਿਓ ਸਾਡੀ ਤਬੀਅਤ ਖਰਾਬ ਹੈ ਜਾਂ ਕੁਝ ਇਹਨਾਂ ਨੇ ਰੋਕਣਾ ਨਹੀਂ ਇਹਨਾਂ ਨੇ ਨਹੀਂ ਰੋਕਣਾ ਇਹਨਾਂ ਨੂੰ ਪਤਾ ਨਹੀਂ ਕਾਦਾ ਵੈਰ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਰੋਜ਼ ਇਹਨਾਂ ਨਾਲ ਮੇਰੀ ਬਹਿਸ ਹੁੰਦੀ ਹੈ ਜੇ ਕਿਸੇ ਮੈਨੇਜਰ ਨੂੰ ਬੁਲਾ ਲਓ ਕਿਸੇ ਨਾਲ पर ਕਦੋਂ ਤੱਕ ਕਰਾਂਗੇ ਸੀ ਕਦੋਂ ਤੱਕ ਇਹਨਾਂ ਦੀ ਮਤਲਬ ਕਿ ਇਹ ਟੌਰਚਰ ਸੰਦੇ ਰਵਾਂਗੇ ਕਈ ਕੰਡਕਟਰਾਂ ਨੂੰ ਤਾਂ ਬੋਲਣ ਤਾਂ ਹੀ ਅਕਲ ਨਹੀਂ ਕਿ ਕਿਵੇਂ ਬੋਲੀਦਾ ਹੁੰਦਾ ਕੁੜੀਆਂ ਨਾਲ ਉਹਨਾਂ ਨੂੰ ਜੇ ਪੁੱਛ ਲਓ ਤਾਂ ਗਲ ਪੈ ਜਾਂਦੇ ਨੇ ਬਹਿਸ ਕਰੀ ਜਾਂਦੇ ਨੇ ਵੀ ਜਿਵੇਂ ਅਸੀਂ ਪਤਾ ਨਹੀਂ ਇਹਨਾਂ ਇਹਨਾਂ ਦੇ ਬਾਪ ਦੀਆਂ ਬੱਸਾਂ ਤੇ ਜਾ ਰਹੇ ਆ ਪਨਾ ਤੁਹਾਨੂੰ ਹੱਥ ਜੋੜ ਕੇ ਕਹਿੰਨੇ ਆ ਕਿਉਂ ਤੁਸੀਂ ਕਿਸੇ ਨੂੰ ਟੌਰਚਰ ਕਰਦੇ ਹੋ ਤੁਹਾਨੂੰ ਤਕਲੀਫ ਕੀ ਆ ਸਾਡੇ ਤੋਂ ਇੱਕ ਵਾਰੀ ਹੋ ਗਿਆ ਦੋ ਵਾਰੀ ਮੈਂ ਹੀ ਨਹੀਂ ਕਹੀਂ ਉਹ ਬੰਦੇ ਨੇ ਇੰਨੀ ਸਪੀਡ ਦੇ ਵਿੱਚ ਚਲਾ ਰਿਆ ਸੀ ਉਹਨੇ ਟੋਲ ਤੋਂ ਪਹਿਲਾਂ ਜਿਹੜਾ ਡਿਵਾਈਡਰ ਆਂਦਾ ਉਹਦੇ ਦਾ ਪਰਿਵਾਰ ਹੈਗਾ ਭਾਈ 70 70 ਪਲੱਸ ਤੁਹਾਡੇ ਕੋਲ ਸਵਾਰੀਆਂ ਬੈਠੀਆਂ ਹੁੰਦੀਆਂ ਉਹਨਾਂ ਦਾ ਵੀ ਪਰਿਵਾਰ ਹੈਗਾ ਕਿਸੇ ਦਾ ਤਾਂ ਫਿਕਰ ਕਰ ਲਿਆ ਕਰੋ ਜੇ ਤੁਹਾਨੂੰ ਆਪਣਾ ਵੀ ਕਰਨੀ ਹੈਗਾ ਮੈਂ ਬੇਨਤੀ ਕਰਦੀ ਹਾਂ ਸਰਕਾਰ ਤੋਂ ਕਿ ਯਾ ਤਾਂ ਇਹਨਾਂ ਦਾ ਡਰੋਪ ਟੈਸਟ ਕਰਾ ਕੇ ਇਹਨਾਂ ਨੂੰ ਬਿਠਾਇਆ ਜਾਏ ਔਰ ਇੱਕ ਇਹਨਾਂ ਨੂੰ ਸਿਖਾਈ ਜਾਏ ਤਮੀਜ਼ ਕੀ ਹਾਂ ਕਿਵੇਂ ਕਿਸੇ ਨਾਲ ਗੱਲ ਕਰਨੀ ਹੈ ਤੁਹਾਡਾ राजपुरी या इस सवारियां नाल सी ता नहीं बिठांदे ठीक है, है कि हां अपनी मर्जी ते उतार सकदे हां तोडा भाई गुंडागर्दी राज दस दो जे तुसी साडे कहए नहीं तन्ना तुसी अपने कहीं ते फिर ना थारो ना अपने कहीं ते भी ना रखो जे तोडा अपना काम नहीं है तां रखो हाथोंंदी किसी भी गल यार ਰੋਜ਼ ਮੈਂ ਹੀ ਨਹੀਂ ਬਹੁਤ ਸਾਰੀਆਂ ਲੇਡੀਜ਼ ਪਰੇਸ਼ਾਨ ਹੁੰਦੀਆਂ ਕੱਲ ਵੀ ਮੇਰੇ ਨਾਲ ਇੱਕ ਲੇਡੀਜ਼ ਇਹਨਾਂ ਨੂੰ ਕਹਿੰਦੀ ਰਹੀ ਕਿ ਹਾਂ ਰੋਕ ਦੋ ਭਾਜੀ ਨੇ ਨੇ ਨਹੀਂ ਅੱਗੇ ਜਾ ਕੇ ਕੋਈ ਬੰਦਾ ਇਹਨਾਂ ਨੇ ਤਾਰਨਾ ਸੀ ਉੱਥੇ ਸਲੋ ਕਰਕੇ ਇਹਨਾਂ ਨੇ ਰੋਕਤਾ ਵੀ ਤੁਸੀਂ ਕਿਸੇ ਦਾ ਤਾਂ ਖਿਆਲ ਕਰ ਲੋ ਹਰ ਇੱਕ ਦੀ ਮਾਵਾ ਪੈਣਾ ਜੀ ਤੁਹਾਡੀਆਂ ਵੀ ਮਾਵਾ ਪੈਣਾ ਟਰੈਵਲ ਕਰਦੀ ਹੋਣੀਆਂ ਜੌਬ ਕਰਦੀ ਹੋਣੀਆਂ ਉਹਨਾਂ ਨੂੰ ਵੀ ਇਹੋ ਜਿਹੇ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਮੈਂ ਕਹਿੰਨੀ ਆ जो ਵੀ ਸਾਡੇ ਇੱਥੇ ਸਰਕਾਰ ਆ ਪੀਆਰਟੀਸੀ ਦਾ ਪ੍ਰਧਾਨ ਆ ਜੋ ਵੀ ਆ ਵਟ ਐਵਰ ਮੈਨੂੰ ਨਹੀਂ ਪਤਾ ਪਲੀਜ਼ ਇਹਨਾਂ ਨੂੰ ਇੱਕ ਵਾਰੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਸਾਡੇ ਤੋਂ ਤਕਲੀਫ ਕੀ ਆ ਰੋਜ਼ ਅਸੀਂ ਟਰੈਵਲ ਕਰਨਾ ਹੁੰਦਾ ਸੀ ਭਾਈ ਜੋਬ ਕਰਦੇ ਆ ਸਾਡਾ ਇੰਨਾ ਹੀ ਆ ਬਜਟ ਕਿ ਹਾਂ ਅਸੀਂ ਰਾਜਪੁਰੇ ਤੋਂ ਸਰਕਾਰੀ ਬੱਸਾਂ ਤੇ ਆਈਏ ਜਾਈਏ ਜੇ ਤੁਹਾਨੂੰ ਕੋਈ ਸਾਡੇ ਨਾਲ ਵੈਰ ਆ ਤਾਂ ਤੁਸੀਂ ਦੱਸ ਸਕਦੇ ਹੋ ਕਿ ਹਾਂ ਤੁਸੀਂ ਆਪਣੀ ਮਰਜ਼ੀ काइंड ਕਾਉਂਟ ਕਾਈਂਡ ਇਨਫੋਰਮੇਸ਼ਨ ਲਈ ਮੈਂ ਦੱਸਦਾ ਰਾਜਪੁਰਾ गगन ਗगन ਚੌਂਕ ਵਿੱਚ ਹੀ ਆ ਗगन ਚੌਂਕ ਵੀ ਰਾਜਪੁਰਾ ਵਿੱਚ ਹੀ ਆ ਠੀਕ ਹੈ